ਸਾਨੂੰ ਇਹਨਾਂ ਦੇਖੋ ਇੱਥੇ ਲੁੱਟਮਾਰ ਆਉਂਦੀ ਪੰਜਾਬ ਵਾਲਿਆ ਤੁਹਾਨੂੰ ਬੇਨਤੀ ਲੰਗਰ ਲਾਉਣੇ ਕੰਜਰੋ ਬੰਦ ਕਰ ਦੋ ਆ ਪੰਜਾਬ ਵਾਲੇ ਮੈਂ ਸਾਡੇ ਪੰਜਾਬ ਵਾਲੇ ਜਿੰਨੇ ਲੰਗਰੀ ਨੇ ਨਾ ਮੈਂ ਪੰਜਾਬ ਵਾਲੇ ਕੰਜਰਾਂ ਨੂੰ ਕਹਿੰਦਾ ਲੰਗਰ ਲਾਉਣੇ ਬੰਦ ਕਰੋ ਆ ਦੇਖੋ खड़े ਆ ਜੀਂਦ ਜੀਂਦ ਅਸੀਂ ਖੜੇ ਆ ਅਸੀਂ ਪੰਜਾਬ ਤੋਂ ਮਸ਼ੀਨ ਲੈ ਕੇ ਆਏ ਆ ਸਮਾਨੇ ਤੋਂ ਸਮਾਨੇ ਤੋਂ ਅਸੀਂ ਮਸ਼ੀਨ ਲੈ ਕੇ ਆਏ ਇੱਥੇ ਅਸੀਂ ਤਿੰਨ ਪਰੌਂਠੇ ਖਾਦੇ ਨੇ ਤਿੰਨ ਗਲਾਸ ਲੱਸੀ ਦੇ ਪੀਤੇ ਨੇ ਸਾਡਾ 1300 ਰੁਪਏ ਨੇ ਬਿੱਲ ਬਣਾਤਾ ਕਹਿੰਦਾ ਜਿੰਨੂ ਸਭ ਤੋਂ ਪਹਿਲੇ ਹੋਟਲ ਵਾਲੇ ਦਾ ਸਭ ਪਹਿਲੇ ਫਰਜ ਹੈ ਯਹਾਂ ਪੇ ਮੀਨੂ ਲਗਾਣਾ ਇਸਕੇ ਪਾਸ ਕੋਈ ਮੀਨੂ ਨਹੀਂ ਹੈ ਕੋਈ ਕੁਛ ਨਹੀਂ ਹੈ ਆਪ ਵੀ ਖਾਣਾ ਖਾਤ ਹੋਗੀ ਕੋਈ ਮਲ ਬਾਹਰ ਜਾ ਕੇ ਆਪ ਬੁਣ ਕੇ ਇਹ ਦੇਖੋ ہماری ਇਹ ਸ਼ਕਲਿਆ 300 ਰੁਪਏ ਦਾ हमको ਲਗਾ ਰਹਾ ਹੈ ਇਹ ਬੰਦਾ ਰੁਪਏ ਦਾ ਪੰਜਾਬ ਸੇ ਹਮ ਆਏ ਠੀਕ ਹੈ ਇਹ ਦੇਖੋ ਦਿਹਾੜੀਦਾਰ ਬੰਦੇ ਹੈ ਇਹ ਸ਼ਕਲਿਆ ਔਰ ਇਹ ਹਰਿਆਣੇ ਕਾ ਡਾਬਾ ਹਮ ਸੇ 300 ਰੁਪਏ ਮੰਗ ਰਹਾ तीन ਪਰੌਂਠੇ ਖਾਦੇ ਨੇ ਅਸੀਂ ਤਿੰਨ ਗਲਾਸ ਲੱਸੀ ਦੇ ਪੀਤੇ ਨੇ ਸਾਡਾ 1300 ਰੁਪਏ ਨੇ ਬਿੱਲ ਬਣਾਤਾ 1300 ਰੁਪਏ ਦੇਖੀਏ 500 ਰੁਪਏ ਦਿੱਤਾ ਇਤੋਂ ਵੱਧ ਅਸੀਂ ਨਹੀਂ ਦੇ ਸਕਦੇ ਦੱਸਣ ਬਾਈ ਜੀ ਕੋ ਧੰਨ ਬਾਈ ਆਪ 500 ਰੁਪਏ ਆਮਨੇ ਦੇ ਦਿਆ ਬਸ ਦੁਬਾਰਾ ਆਏ ਬਾਦ ਕੇ ਨੋੜੀ ਆਪ બાઉજી હરેક દા રાઈટ આ સાડા પૂછના આ રાઈટ તો પેલે જ આપને રેટ કે લાગ કે મેનું એ તા હે કે બના થા થરેજી બાઈજી થોડી જિમ્મેદારી કી બનદી આ થોડી મેનું લગાણદી જિમ્મેદારી બનદી કે નહીં એક મિનિટ એક મિનિટ અડ જા અગર આપને मेरी बात करना है, है। तू पर बात मत करा 500 रुपए दे 500 रुपए 500 हो रहा इसमें मेरी बात सुनो मैं अपने बात वीडियो बना रिपोर्ट बना ये वाले हां ले मेरे गिल्ला सहमति तो दियो और आप भी गवर्नमेंट जाओगे तो आपको पता है ना आप भी घूमते फिरते हो आपको पता है ना मैं, मैं, आ, मेरी बात हो। आप होटलों में रुकते होगे मिनू लगा होता है ना मैं आपने एक बात लगा था मैंने आपकी बात 100% सहमत हूं लेकिन यह बात आप पहले पूछनी चाहिए इसे